ਅੰਟੀ ਜੀ ਤੁਹਾਨੂੰ ਕੀ ਲੱਗਦਾ ਉਹ ਜਿਹੜਾ ਨੂੰ ਕਾਹਦੀ ਅੱਖਾਂ ਨਾਲ ਕੱਢੇ ਜਾਂਦੇ ਨੇ ਉਹ ਦੇ ਤਾਂ ਉਹ ਤਾਂ ਹੋ ਰਿਹਾ ਹੈ ਇਹਦਾ ਹੀ ਮੰਤਰੀ ਵਾਡ ਵਾਸਤੇ ਉਹ ਕਿੱਧਰ ਬੈਠੇ ਚੱਲਣ ਕਰਾਉਂਦੇ ਨੇ ਕਿੱਥੋਂ ਕਬਰਾਂ ਦਾ ਤੇਰੇ ਨਾਲ ਬੰਦੂ ਨਰਸਾ ਮਨਾ ਕੇ ਆਉਂਦਾ ਆ ਤੇਰਾ ਦਾ ਦਸ ਦਾ ਦਾ ਨਾ ਚਾਹਦਾ ਕੋਈ ਨਹੀਂ ਜੇ ਅੱਗੇ ਖੜਦਾ ਹੈ ਤੇ ਤੇ ਪੈਰ ਬਰਾ ਵਜਾ ਤੁਰਦੇ ਫਿਰਦੇ ਨੇ ਕੱਲ ਨੂੰ ਕੋਈ ਨਹੀਂ ਆਉਂਦਾ ਇੱਥੇ ਉਹਨਾਂ ਆਪਣੇ ਬਾਹਰ ਦੇ ਮੂਰ ਵੀ ਨਹੀਂ ਨੰਗਣ ਦਿੰਦੇ ਚਲੋ ਥੈਂਕ ਯੂ ਜੋ ਵੀ ਮਤਲਬ ਅੱਜ ਕੋ ਸਾਡੇ ਸਰਕਟਾ ਤੋਂ ਵੀ ਸੇ ਰਿਹਾ ਹੈ ਸਾਡੇ ਕੰਮ ਹੈ ਹੈ ਇਹਨਾਂ ਨੇ ਕੁਝ ਨਹੀਂ ਕੀਤਾ ਜੀ ਨਾ ਹੈਂ ਤੁਸੀਂ ਕੀ ਉਮੀਦ ਕਰਦੇ ਹੋ ਜੇ ਤਾਂ ਕੋਈ ਕਰ ਦੂਗਾ ਤਹੀ ਹੈ সুইমিਂਗ ਪੂਲ ਬਣ ਜਾਂਦਾ ਮਾੜਾ ਜੰਮੀ ਆ ਜਾਓ ਉਧਰੋਂ ਉੱਚਾ ਇਧਰੋਂ ਨੀਵਾਂ ਹੋ ਗਿਆ ਅੱਛਾ ਜੀ ਇੰਨੇ ਕ ਵੇਖ ਉੱਥੇ ਤੱਕ ਲਾ ਬਤ ਤਾਨੂੰ ਕੀ ਲੱਗਦਾ ਮੈਮ ਆਪਣਾ ਬੀਜ ਆਜ਼ਾਦ ਮੀਤਵਾਰ ਆਣੇ ਚਾਹੀਦੇ ਨੇ ਜਾਂ ਕਿਹੜੀ ਵਿਰਾਸਤੀ ਪਾਰਟੀ ਆਣੀ ਚਾਹੀਦੀ ਹੈ ਠੀਕ ਆ ਤੁਹਾਨੂੰ ਸਤਿ ਸ਼੍ਰੀ ਅਕਾਲ ਮੈਨੇ ਜੀ ਧੰਨਵਾਦ ਆ ਜਾਓ ਬੇਟੇ ਜਾ ਬਲਾਈਏ ਆ ਜਾਓ ਬਾਬਾ ਜੀ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਵੀ ਬਰਾਸਟ ਪਾਰਟੀਆਂ ਜਾਂ ਮਤਲਬ ਆਜ਼ਾਦ ਮੀਦਵਾਰ ਆਣਾ ਚਾਹੀਦਾ ਜਾਂ ਕਿਸ ਤਰ੍ਹਾਂ ਆਣੀ ਚਾਹੀਦੀ ਹੈ ਬਹੁਤ ਪੁਰਾਣਾ ਜਾਣਦਾ ਹੀ ਹੈ ਹਾਂਜੀ ਬਹੁਤ ਹੀ ਨਾਬੇ ਮੇਰੀ ਸਿਸਟਰ ਕਰਨਿਆ ਸਾਡੇ ਕੌਮ ਜੀ ਵਧੀਆ ਪਰਸਨੈਲਿਟੀ ਐ ਸਾਰਾ ਪਛੋਰੀਆ ਜੀ ਅੱچھے ਵਿਚਾਰ ਨੇ ਇਹਨਾਂ ਦੇ ਬਹੁਤ ਹੀ ਗੁੱਡ ਬੰਦੇ ਜੀ ਬਹੁਤ ਸੇਵਾਦਾਰ ਹਾਂਜੀ ਥੈਂਕ ਯੂ ਜੀ ਧੰਨਵਾਦ ਖਾਲਸਾ ਕਾਲਜ ਹੋ ਗਿਆ ਗਰਲਸ ਕੋਲੇ ਸਾਰੀ ਪਰਿਵਾਰ ਵੱਲੋਂ ਜ਼ਮੀਨ দান ਕੀਤੀ ਗਈ اسی یہی بینتی کر رہے ہیں پارٹی تو پر اٹھ کے اپا ووٹ پائیے چون سمبل نہ دیکھیے اپ فیصلہ گزار نہ تشہہ سب کو بڑے ہوں پلیز اپنے ہاتھ دیہ گھر سننے ہوئے پے نے بے روزگاری نے گھر ਵਧੀਆ ਲੀਡਰ ਚੁਣ ਕੇ ਇਹ ਜੇ ਮੌਕੇ ਪੈਦਾ ਕਰੀਏ ਆਪਾਂ ਨੂੰਰੇ ਬੱਚੇ ਨੂੰ ਰੋਜ਼ਗਾਰ ਵੀ ਮਿਲ ਸਕਦਾ। ਬੰਨੀਆਂ ਸਾਡਾ ਮੇਨ ਮੋਰਟਿੰਗ ਕੀ ਹੈ ਸਿੱਖਿਆ ਰੋਜ਼ਗਾਰ ਤੇ ਸਿਹਤਾਂ। ਇਹ ਨਾਰੀਆਂ ਆ ਇਹਦਾ ਸਰਕਾਰ ਦੇ ਵੈਸੇ ਹੀ ਫੜਨੇ ਪਾਰੇ ਆਪਾਂ ਨੂੰ ਆਸ਼ਾਨ ਜਿਹਾਉਂਦੇ ਸੀ ਨਾਲੀਆਂ ਬਣਾਉਂਗੇ ਇਹ ਤਾਂ ਇਹਨਾਂ ਨੇ ਵੈਸੇ ਵੀ ਕਰਨੀਆਂ। ਅਸਲੀ ਡਵੈਲਪਮੈਂਟ ਆਪਾਂ ਜਦੋਂ ਆ ਤਿੰਨ ਮੁੱਦੇ ਪੂਰੇ ਹੋਏ ਤਾਂ ਹੋ ਗਈ ਸੀ। ਇਹਦਾ ਜਦੀਆਂ ਨਾਰੀਆਂ ਤਾਂ 70-80 ਸਾਲਾਂ ਤੋਂ ਚੱਲਦੀ ਯਾਰ ਇਹਨੇ ਕਦੇ ਪੱਟੀਆਂ ਉੱਚੀਆਂ ਕਰਤੀਆਂ ਨੀਵੀਆਂ ਕਰਤੀਆਂ ਤਾਂ ਚੱਲੀ ਜਾਣ ਤੇ ਅੱਗੇ ਵੀ ਚੱਲੀ ਜਾਣ। ਇਹਨਾਂ ਤੋਂ ਉੱਪਰ ਉੱਠ ਕੇ ਆਪਾਂ ਵੋਟ ਪਾਈਏ। ਸੋ ਸਮਝ ਕੇ ਔਰ ਟੌਕਸੀ ਆਪਾਂ ਨੂੰ ਐਲਾਨ ਹੋਇਆ ਚੋਂ ਨਿਸ਼ਾਨ ਤੇ ਹੋਪ ਤੁਸੀਂ ਕਰੋਗੇ ਸਰ ਸਾਡੀ ਹਰ ਰੋਜ਼ ਥੈਂਕ ਯੂ ਐਂਡ ਜੀ ਹਾਂ ਜੀ ਮਾਸ਼ਲਾਗੇ ਪੜੀ ਜ਼ਰੂਰੀ ਠੀਕ ਹੈ 40 ਵਾਜੀ ਦੇ ਉੱਪਰ ਉੱਠ ਕੇ ਇਸ ਵਾਰ ਆਪਾਂ ਨੇ ਚਿਹਰਾ ਦੇਖਣਾ ਹੀ ਨਹੀਂ ਵਾਰ ਕੋਹ ਚੜ੍ਹ ਜੇ ਹੁੰਦੇ ਪੜੇਗਾ ਜਰੂਰ ਵੀ ਪੰਜ ਮਿੰਟ ਲਾ ਕੇ ਇਹ ਸਪੋਰਟ ਕਰੇਗੀ ਧੰਨਵਾਦ ਜਰੂਰ ਜਰੂਰ ਸ਼ਾਮੇ ਔਟੋ ਰਿਕਸ਼ਾ ਆ ਔਟੋ ਰਿਕਸ਼ਾ ਠੀਕ ਥੈਂਕ ਯੂ ਆਪਨਾ ਟੈਕਸ ਲਿਸਟ ਕਰੀ ਦੇਣਾ ਤਾਂ ਆਦਾ ਇਹ ਕਰਨਾ ਹੈ ਕਿ ਉੱਧਰ ਜਾ ਰਹੇ ਹਾਂ ਕਿੰਨੇ ਪੈਂਡਿੰਗ ਪੈਲੇ ਸੌਦੇ ਕਿੰਨੇ ਜੰਮੀਆਂਸ ਆ ਹੈ ਕਿੰਨੇ ਸਬਜ਼ੀ ਆ आइए बैठते जी आ गए हां जी सच्ची गाड़ी जी और ना मोसा हैं इसमें पार्टी उसके वोट चाहिए पार्टी सिंबल देखिए फैमिली बैकग्राउंड भी देखिए ਇਹ ਸਾਰਾ ਇਹਨਾਂ ਨੂੰ ਮੈਂ ਆਟੋ ਰਿਕਸ਼ਾ ਮਿਲਿਆ 9077 ਬੀ ਕਲੰਡਰ ਵੱਲੋਂ ਵੀ ਓਨੈਸਟੀ ਵਾੜਨਾ ਸਨਮਾਨਾ ਗਿਆ ਇਹਨਾਂਾਰੇ ਪਰ ਸਭ ਮੈਂ ਜਿਹੜਾ ਚੈਲੰਜ ਇਹਨਾਂ ਵਿੱਚ ਫਸਦੇ ਰੂਟ ਕਰ ਦਿੰਦੇ ਆ ਕੱਲ ਦਿੱਤਾ ਟਾਈਮ ਦਵਾਂਗੇ ਮੈਂ ਕਰਦਾ ਦੂਸਰਾ ਗੇਟ ਆਈ ਸਾਹਮਣੇ ਇੱਥੇ ਲਾਕਾਂ ਅੱਜ ਅੱਜ ਇਸ ਦੇ ਵਿੱਚ ਜਦੋਂ ਜਦ ਇਹ ਲੜ ਰਹੇ ਨੇ ਤੋਂ ਨਿਸ਼ਾਨਾ ਔਟੋ ਰਿਕਸ਼ਾ ਹੈ ਇਹ ਅੱਜ ਨੇ ਸਾਰੇ ਕੰਮ ਜੋ ਜੋ ਕੀਤੇ ਨੇ ਇਹਨਾਂ ਨੇ ਸੋ ਸਾਰੇ ਦੇ ਦਿੱਤੇ ਹੋਏ ਨੇ ਸੌਰੀ ਆਈ ਡਿਡਨਟ ਗੈਟ ਦੈਟ ਜਾਰਜ ਦਾ ਸਾਰੀ ਜ਼ਮੀਨ ਪਰਿਵਾਰ ਵੱਲੋਂ ਦਾਨ ਕੀਤੀ ਗਈ ਹੈ ਰਜਰ ਦੇ ਆਪਣੇ ਨਾਦੇ ਹੋਲਿਕ ਹਜ਼ਾਰਾਂ ਦੀ ਗਿਣਤੀ ਦੀ ਨੌਜਵਾਨ ਕੰਮ ਕਰਦੇ ਨੇ ਉਹ ਵੀ ਇਹ ਪਰਿਵਾਰ ਲੈ ਕੇ ਆਏ ਸੀ ਸਵਰਗੀ ਗੁਰਦਰਸ਼ਨ ਸਿੰਘ ਦੇ بیٹے ਨੇ ਸਭ ਤੋਂ ਵੱਡੀ ਗੱਲ ਇਹਨੂੰ 9077 ਚ ਓਨੈਸਟੀ ਦਾ ਇਮਾਨਦਾਰੀ ਦੇ ਅਵਾਰਡ ਨਾਲ ਸਨਮਾਨਿਆ ਗਿਆ ਨੰਨ ਲੰਡਨ ਤੋ ਆਪਾਂ ਦੇ ਪ੍ਰੈਸਟ ਲੀਡਰ ਨੂੰ ਛੱਡ ਕੇ ਇਮਾਨਦਾਰ ਛਵੀ ਵਾਲੇ ਉਮੀਦਵਾਰ ਨੂੰ ਦਿੱਤਾ ਹੈ ਜੀ ਉਸੇ ਪਾਸੇ ਜਾਵਾਂਗੇ ਆਪਾਂ ਤੁਸੀਂ ਕੀ ਸੋਚਦੇ ਹੋ ਜੀ ਕੀ ਸੋਚਦੇ ਹੋ ਤੁਸੀਂ ਕਿਸ ਕਿਹੜੇ ਚੰਗੇ ਕੰਮ ਕਰਦੇ ਇਹਨਾਂ ਬਾਰੇ ਇੰਨਾ ਤਾਂ ਜੀ थैंक यू हमारे आजाद मीर द्वारा ने सरकार बनानी है।, है कोई नहीं थैंक यू तीन वोटा अपनी है कोई पक्का करियो है आजाद मीर द्वारा से ऑटो रिक्शा छोड़ने सारे अच्छा थैंक यू थैंक यू आलेलुया मैं की तरफ से दर्द में और शिवाजी वाला नंबर बना कर पर सब सेट में मेरी क्रिएट कर रहा हूं मेरा पर्सनल से कोई नहीं है डैमेज है ਸਾਡੇ ਦੇਖ ਤੋਂ ਸੁਰੱਖਿਅਤ ਕੇ ਬੋਟ ਤੋਂ ਅਗਲਾ ਚੌਕ ਦੇ ਕਾਲੀ ਦੇਖਣਾ ਬਹੁਤ ਅਰੇਕਟਰ ਬੈਕੌਂਡ ਦੇਖਦੇ ਹੋਏ ਜੀਹਨ ਜੀ ਬੋਟ ਤੋਂ ਸੱਚੀ ਕਾਰ ਵੀ ਇਸ ਖੇਤਰ ਉਪਰ ਚਿਹਰਾ ਤੀ ਵਾਹਨ ਦਿੱਤਾ ਹੋਇਆ ਕੰਡਰ ਹੈ i didn't get that आजाद उम्मीदवार खड़े होंगे ठीक है तो ये प्लीज रिक्वेस्ट है कि अरे रिक्वेस्ट करने की जरूरत नहीं हम वोट डालेंगे ਜਿਹੜੀ ਨੇ ਹੁਣ ਤੱਕ ਸਭ ਨੂੰ ਲੁੱਟਿਆ ਹੀ ਐ ਫੇਰ ਆਪਾਂ ਕੀਆ ਕਰਾਂਗੇ ਪਾਰਟੀ ਆਣੀ ਚਾਹੀਦੀ ਔਰ ਨਹੀਂ ਨਾ ਆਣੀ ਚਾਹੀਦੀ ਨਵੇਂ ਨਮਿਆਂ ਨੂੰ ਜਿਤਾਣਾ ਚਾਹੀਦਾ ਮੈਂ ਇਸ ਹੱਕ 'ਚ ਆਂ ਜੀ ਪਰ ਅਗਰ ਉਹ ਲੋਕ ਫੇਰ ਜਿੱਤ ਜਾਂਦੇ ਨੇ ਤਾਂ ਫੇਰ ਕੀਆ ਕਰਾਂਗੇ ਆਪਾਂ ਇਹਦੇ ਆਕਟਿਵਿਸਮਾਤਨ ਕਰਨਗੇ ਜਿਹੜੇ ਸਾਡੇ ਤਿੰਨ ਮੁੱਦੇ ਤੇ ਸਾਡੇ ਨਾਲ ਸਹਿਮਤੀ ਕਰਨ। ਬਸਤ ਹੈ ਸਾਡਾ ਐਜੂਕੇਸ਼ਨ ਵੀ ਵਧੀਆ ਐਜੂਕੇਸ਼ਨ ਦੇ ਜਿਹੜੀ ਸਾਨੂੰ ਗਰੰਟੀ ਦੋ। ਸੈਕੰਡ ਇੰਪਲੋਇਮੈਂਟ ਤੇ ਤੀਜੀ ਹੈਲਥ ਇਹ ਸਾਡੇ ਤਿੰਨ ਮੇਨ ਪਲੀਜ਼ ਤੁਸੀਂ ਦਿਸਟ੍ਰਿਬਿਊਟਿੰਗ ਕਰਨਾ ਤੁਸੀਂ ਚਿੰਤਾ ਨਾ ਕਰੋ ਚਾਰ ਹਰ ਤਨ ਚਾਰੋਂ ਹੀ ਪਾਵਾਂਗੇ ਥੈਂਕ ਯੂ ਮੈਮ ਮਿਹਰਬਾਨੀ ਜੀ ਥੈਂਕ ਯੂ ਥੈਂਕ ਯੂ ਥੈਂਕ ਤੁਸੀਂ ਡੋਰ ਟੂ ਡੋਰ ਕੈਂਪੇਨ ਕਰ ਰਹੇ ਹੋ ਤੁਹਾਨੂੰ ਕਿਸ ਤਰ੍ਹਾਂ ਦਾ ਮਿਲਿਆ ਜੀ ਬਹੁਤ ਵਧੀਆ ਲੱਗਦਾ ਹੈ ਕਿ ਆਜ਼ਾਦ ਬਣੇ ਅੱਜ ਇਸ ਇਲੈਕਸ਼ਨ ਵਿੱਚ ਜਿੱਤेंगे ਕਿਉਂਕਿ ਆ ਪਾਰਟੀ ਅਕੇ ਬਹੁਤ ਨਹੀਂ ਕਰਤੇ ਹੈ ਅੱਜਕਲ ਤਾਂ ਬਹੁਤ ਬੜਿਆ ਲੱਗਦਾ ਹੈ ਬਹੁਤ ਬੜਿਆ ਦੀਪ ਸਿੰਘ ਨੇ ਕਿਹਾ ਜੀ ਆਜ਼ਾਦ ਉਮੀਦਵਾਰ ਨੇ ਜੀ ਅੱਛਾ ਅੱਛਾ ਹਾਂ ਜੀ ਇਹ ਕਿ ਜੈਨ ਸਾਹਿਬ ਵੀ ਆਜ਼ਾਦ ਨੇ ਹਾਂ ਜੀ ਇਹ ਸਰਦਾਰ ਜਗਨਸ਼ ਸਿੰਘ ਹੁੰਦੇ ਸੀ ਨਾ ਬੇਟੇ ਜੀ ਉਹਨਾਂ ਦੇ ਬੇਟੇ ਨੇ ਜੀ ਹੈ ਉਹਨਾਂ ਦੇ ਬੇਟੇ ਨੇ ਜੀ ਛੋਟੇ ਮੈਂ ਉਹਨਾਂ ਦੀ ਡੋਟਣਾ ਜੀ ਉਹਨਾਂ ਦੇ ਬੇਟੇ ਆ ਹਾਂ ਇੱਕ ਉਹ ਵੀ ਹੈਗੇ ਮਿਸਟਰ ਵੀ ਹੈ ਬੇਟਾ ਉਹਨਾਂ ਦਾ ਹਾਂ ਜੀ ਉਹਨਾਂ ਬਹੁਤ ਵੱਡੇ ਨੇ ਉਹ ਵੱਡੇ ਨੇ ਜੀ ਮੈਂ ਨਾ ਬੇ ਰਿਹਾ ਨਾ ਸਭ ਹੋ ਰਿਹਾ ਮੈਂ ਹਾਂ ਤੇ ਉਹਨਾਂ ਨਾਲ ਚੱਲ ਰਿਹਾ ਹਾਂ ਜੀ ਅੱਛਾ ਤੁਸੀਂ ਇਹ ਵੱਡੇ ਨੇ ਜੀ ਸਭ ਤੋਂ ਹਰਨਦੀਪ ਜੀ ਕਾਕਾ ਕਾਕਾ ਹਾਂ ਜੀ ਇਹ ਜਸਦੀਪ ਨੇ ਅੱਛਾ ਕਰਦੇ ਹਾਂ ਜੀ ਇਸ ਵਾਰ ਟਾਟਾ ਟਾਟਾ ਦਾ ਹੁਕਮ ਸਾਡੇ ਦਾ ਬਹੁਤ ਅੱਛੇ ਰਿਲੇਸ਼ਨਸ ਮੈਡਮ ਜੇ ਤੁਸੀਂ ਨਸ਼ਾ ਕਿੱਥੇ ਨੋਂਦਾ ਇਹ ਕੰਮ ਕਰਦਾ 24663 1990 ਰਿਹਾ ਜੀ ਜਰ ਘਰ ਅੰਮੇਸ토리 ਬਹੁਤ ਮੁਸ਼ਕਿਲ ਹੈ ਜੀ ਨਾ ਸੁਣਿਆ ਬਹੁਤ ਗੁੱਸੇ ਨੇ ਜੀ ਇਹਨਾਂ ਸ਼ਰੀਰ ਕੀ ਉਹਨਾਂ ਹੀ ਮਹਾਚੋਰ ਹਾਂ ਦੁਲਕੇ ਬੋਲੋ ਸਾਹਿਬ ਕੋਈ ਨਹੀਂ ਪੈਰਟ ਹਜ਼ਾਰ ਕਰੋੜ ਦਾ ਇਸ ਤੋਂ ਉਹਨਾਂ ਦੇ ਕਦੇ ਜਾਂਦੇ ਵੀ ਹੈ ਨਹੀਂ ਸਭ ਤੋਂ ਇਮਾਨਦਾਰ ਹੁੰਦਾ ਹਮ ਲੋਕ ਆਮ ਲੋਕ ਵੀ ਨੇ ਸਰ ਕੀ ਲੱਗਦਾ ਤੁਹਾਨੂੰ ਦਰਸਤੀ ਪਾਰਟੀਆਂ ਆਣੀਆਂ ਨਹੀਂ ਚਾਹੀਦੀਆਂ ਕੋਈ ਫਾਇਦਾ ਨਹੀਂ ਆਉਂਦਾ ਕੀ ਕਹੂਗਾ ਤੁਸੀਂ ਆਪਣਾ ਇੱਕ ਇਮਾਨਦਾਰ ਬੰਦਾ ਨਾ ਉਹ ਜ਼ਰੂਰ ਆਏਗਾ ਜਿਹੜੀ ਮਰਜੀ ਪਾਰਟੀ ਦਾ ਹੋਵੇ ਪਰ ਇਮਾਨਦਾਰ ਬੰਦਾ ਹੋਵੇ ਬੇਸ਼ੱਕ ਆ ਕੇ ਜੀ ਕੰਮ ਕਰਿਆ ਕਿ ਲੋਕਾਂ ਦਾ ਕੰਮ ਕਰੇ ਜੀ ਸਭ ਤੋਂ ਵੱਡੀ ਗੱਲ ਹੈ ਸਰ ਇਹੀ ਹੈ ਠੀਕ ਨੇ ਲੁੱਟ ਲਿਆ ਅਮਰਿੰਦਰ ਨੇ ਲੁੱਟ ਲਿਆ ਸਾਲੇ ਨੇ ਹਮਮ ਸਿਗਾਲ ਜੀ ਅੱਜ ਸਾਡੇ ਨਾਲ ਜਸਦੀਪ ਸਿੰਘ ਨਿੱਕੂ ਦੇ ਸਿਸਟਰ ਨੇ ਅਸੀਂ ਉਹਨਾਂ ਨੂੰ ਪੁੱਛਾਂਗੇ ਹਾਂ ਹਾਂਜੀ ਸੱਸੀ ਕਾ ਮੈਂ ਸੱਸੀ ਕਾਲ ਜੀ ਤੁਹਾਡਾ ਧੰਨਵਾਦ ਜੀ ਮੈਮ ਕੀ ਕਹੂੰਗੇ ਜਿਹੜਾ ਡੋਰ ਟੂ ਡੋਰ ਤੁਹਾਨੂੰ ਕਿਸ ਤਰ੍ਹਾਂ ਦਾ ਬਹੁਤ ਅੱਛਾ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਜੀ ਤੇ ਸਾਰੇ ਸਾਰੇ ਲੋਕ ਕਾਫੀ ਅੱਕੇ ਹੋਏ ਨੇ ਪਾਰਟੀਆਂ ਤੋਂ ਜੀ ਨਵਾਂ ਚਿਹਰਾ ਟੁੰੜਰੇ ਨੇ ਜੀ ਕਾਫੀ ਲੋਕਾਂ ਨੇ ਕਿਹਾ ਕਿ ਅਸੀਂ ਦੇਖ ਲਾਂਗੇ ਅਸੀਂ ਨਾਰਮਲੀ ਇੰਡੀਪੈਂਡੈਂਟ ਕੈਂਡੀਡੇਟਾਂ ਆਤ ਉਮੀਦਵਾਰ ਨੂੰ ਨਹੀਂ ਵੋਟ ਪਾਉਂਦੇ ਪਰ ਇਸ ਵਾਰ ਅਸੀਂ ਜ਼ਰੂਰ ਦੇਖਾਂਗੇ ਤੇ ਅ ਬਸ ਸਾਨੂੰ ਕੋਈ ਚਾਹੀਦਾ ਕਿ ਸੇਵਾ ਕਰੇ ਆਪਣੇ ਜਿੱਤਣ ਤੋਂ ਬਾਅਦ ਏ ਬਣਨ ਤੋਂ ਬਾਅਦ ਕੈਂਡੀਡੇਟ ਬਣਨ ਤੋਂ ਬਾਅਦ ਜਨਤਾ ਦੇ ਕੀ ਹੋ ਰਹੇ ਤੁਹਾਡੇ ਪਹਿਲ ਦੇ ਆਧਾਰ ਤੇ ਕਿਸ ਤਰ੍ਹਾਂ ਦੇ ਕੰਮ ਕੀਤੇ ਜਾਣਗੇ ਜੀ ਪਹਿਲੇ ਸਭ ਤੋਂ ਪਹਿਲਾਂ ਆਈ ਥਿੰਕ ਪੰਜਾਬ ਪੂਰੇ ਪੰਜਾਬ ਨੂੰ ਲੋੜ ਹੈਗੀ ਹੈ ਕਿ ਰੋਜ਼ਗਾਰ ਦੀ ਠੀਕ ਹੈ ਜੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕੁਝ ਨਾ ਕੁਝ ਇੰਡਸਟਰੀ ਲੈ ਕੇ ਆਈਏ ਕਿ ਉਹੀ ਪਾਰਟੀ ਨਾਲ ਸੰਪਰਕ ਕਰਾਂਗੇ ਅਗਰ ਅਸੀਂ ਜਿੱਤੇ ਤੇ ਉਹੀ ਪਾਰਟੀ ਨਾਲ ਸੰਪਰਕ ਕਰਾਂਗੇ जो ਸਾਨੂੰ अपना ਇੱਥੇ ਵਾਦਾ ਕਰਨਗੇ ਜ਼ਰੂਰ ਆ ਕੇ ਇੱਥੇ ਕੋਈ ਨਾ ਕੋਈ ਇੰਡਸਟਰੀ ਖੋਲਣ ਜੋ ਅਸੀਂ 4 हजार 5000 ਲੋਕਾਂ ਦੇ ਨੂੰ ਰੋਜ਼ਗਾਰ ਦੇ ਸਕੀਏ ਠੀਕ ਹੈ ਜੀ ਤੇ ਬਾਕੀ ਦੂਜਾ ਸੀ ਨੋਟਿਸ ਕੀਤਾ हेल्थ ਇੱਥੇ ਹੈਲਥ ਕੇਅਰ ਹੈਲਥ ਸਰਵਿਸਿਜ਼ ਇੱਥੇ ਕੁਝ ਨਹੀਂ ਹੈਗਾ ਪਟਿਆਲਾ ਦਿਹਾਤੀ ਚ ਇੱਕ ਡਿਸਪੈਂਸਰੀ ਹੈਗੀ ਹੈ ਉਹ ਵੀ ਅਗਰ ਕਿਸੇ ਨੂੰ ਵਿਚਾਰੇ ਨੂੰ ਕਿਸੇ ਐਮਰਜੈਂਸੀ ਹੋ ਜਾਂਦੀ ਹੈ ਉੱਥੇ 2-2 ਘੰਟੇ ਵੇਟ ਕਰਨਾ ਪੈਂਦਾ ਤਾਂ ਅਗਰ